mereya prastain jum takda bamdiyo dechho tumo bainwa sale me dite la parichito as rote pokre domen dik tap the belle war all you know i didi tore mera line te khaimni and then wale dite na dakara chaini tar tar ek tapela sundiya bike nu top deveri pore musa daben nahi phunu main nahi onda apne kapde ni ari dorchi tale ne believe mera phone dadi torchi terei fore apo is attendale dal tu ke la hua tie potio tabina chal chu man le klem para danda ni ma bas hasne ne te jere chade khare khas agal moti bas bana dino nahi mai apne team ma lok den studio de mareya te khad de mai sikhe la hun jinne mai to dab le gaya o tarajna jinna nu na fikiyan ke jenu ni padachin te ki ki ne amteya gur din de aisa na ban rak ke sikhiya te gas uda ni mai to ke anikiya ee to mere mare laer kal hi challi yaad hai lakmi ne ditte ohi keem jidiyan aaloy bas nissara poon shaabari kona pala kala pole gitta moh kamona me tong ba the black in dream city like the young da g e a ba 2023 won kill the host shop